ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬੜੇ ਬਿਜ਼ੀ ਸ਼ਡਿਊਲ ਚੋਂ ਸਾਡੇ ਛੋਟੇ ਜਿਹੇ ਸਨੇਹ ਇੱਥੇ ਪਹੁੰਚੇ ਹੋ ਅੱਜ ਆਮ ਆਦਮੀ ਪਾਰਟੀ ਨੂੰ ਪਟਿਆਲੇ ਦੇ ਵਿੱਚ ਇੱਕ ਬਹੁਤ ਵੱਡਾ ਪਟਿਆਲੇ ਇੱਕ ਜਿਵੇਂ ਕਹਾਂਗਾ ਪੂਰੇ ਪੰਜਾਬ 'ਚ ਹਲਾਰਾ ਜਾਏਗਾ ਬਹੁਤ ਵੱਡਾ ਹਲਾਰਾ ਮਿਲਿਆ ਔਰ ਅਕਾਲੀ ਔਰ ਸਯੁਕਤ ਸਮਾਜ ਮੋਰਚਾ ਸਪੈਸ਼ਲੀ ਸਯੁਕਤ ਸਮਾਜ ਮੋਰਚਾ ਔਰ ਕਾਂਗਰਸ ਨੂੰ ਬਹੁਤ ਵੱਡਾ ਚੱਕਾ ਹੈ ਅੱਜ ਇੱਕ ਬਹੁਤ ਹੀ ਜਿਹੜੇ ਸਾਡੇ ਪਟਿਆਲੇ ਦੇ ਐਮੀਨੇਟ ਜਿਹੜੇ ਐਡਵੋਕੇਟ ਆ ਪ੍ਰਭਜੀਤ ਸਿੰਘ ਜਿਹੜੇ ਇੱਕ ਸਯੁਕਤ ਸਮਾਜ ਮੋਰਚੇ ਦੇ ਆਈਟੀ ਸੈੱਲ ਦੇ ਬਹੁਤ ਬਹੁਤ ਐਕਟਿਵ ਰਹੇ ਹੈ ਇਨਚਾਰਜ ਰਹੇ ਹੈ ਔਰ ਉਹਨਾਂ ਦੇ ਲੀਗਲ ਸੈਲ ਦੇ ਵਿੱਚ ਵੀ ਔਰ ਬੜੇ ਲੰਬੇ ਪੂਰਾ ਇੱਕ ਸਾਲ ਇਹਨਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ ਹੈ ਤੇ ਅੱਜ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਤੋਂ ਕਨਵਿੰਸ ਹੋ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਔਰ ਬਹੁਤ ਸਾਰੇ ਉਹਨਾਂ ਨੇ ਹੋਰ ਸਹਿਯੋਗੀਆਂ ਨੇ ਅੱਜ ਨਾਲ ਤਕਰੀਬਨ ਤਕਰੀਬਨ 4-500 ਜਿਹੜੇ ਪਰਿਵਾਰ ਆ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਰਹੇ ਆ ਜਿਹਦੇ ਵਿੱਚ ਰਜਵੰਤ ਸਿੰਘ ਸੰਧੂ ਜਿਹੜੇ ਕਬੱਡੀ ਦੇ ਕੋਚ ਆ ਪੂਰੀ ਕਬੱਡੀ ਦੇ ਬਹੁਤ ਵੱਡੇ ਇੱਕ ਜਿਹੜਾ ਸਪੋਰਟਸ ਪਰਸਨ ਦੇ ਨਾਲ ਹੋਏ ਆ ਚੌਧਰੀ ਰ ਦਰਜੀਤ ਸਿੰਘ シना जी சூரਪੁਰ ਤੋਂ اور ਰਕਵਿੰਦਰ ਸਿੰਘ ਸਰਪੰਚ ਜੀ ਇਹ ਵੀ ਆਪਣੇ ਆਪਣੇ ਜਿਹੜੇ ਨਗਰ ਦੇ ਬਹੁਤ ਸਾਰੇ ਬੰਦਿਆਂ ਦੇ ਨਾਲ ਸ਼ਾਮਲ ਹੋਏ ਆ ਗੁਰਵਜਨ ਸਿੰਘ ਲਾਲਕਾ ਜੀ ਸੁਖਦੇਵ ਸਿੰਘ सुरेंद्रਪਾਲ ਸਿੰਘ ਚਾਹਲ اور ਐਡਵੋਕੇਟ ਸੁਵਿੰਦਰ ਸਿੰਘ ਆਮ ਆਦਮੀ ਪਾਰਟੀ ਸਰਕਾਰ ਬਣਾਉਣ ਜਾ ਰਹੀ ਹੈ ਬਟ ਹੁਣ ਇਸ ਵਾਰੀ ਇਹਨਾਂ ਦੇ ਆਉਣ ਤੋਂ ਬਾਅਦ और बहुत बड़ी एकड़ी लैंडस्लाइड विक्ट्री है वो आम आदमी पार्टी को मिलेगी और जड़ियां ट्रेडिशनल पार्टियां रवायती पार्टियां हैं किया वो इस बार इकट्ठियां हो के भी जो वो चीटिंग कर दिया वो करके भी और जो भी अव्यूज ऑफ पावर कर दिया अब्यूज ऑफ मनी कर करके भी इस बार ये जनता जब्त होने वाली है क्योंकि मैं हूं सीधा अपने कब्बे तो इथे आ रहे गुरुबख्श कॉलोनी गुरु नानक नगर लोगों को बुनियादी सुविधा नहीं है सीवरेज कंपनी करता ਮੀ ਪੈਦਾ ਕਲੀਆਂ ਦੇ ਵਿੱਚ ਪਾਣੀ ਖੜਾ ਸਟਿੰਗ ਕਰ ਰਹੀਆਂ ਬਿਜਲੀ ਦੇ ਬਿੱਲ ਲੋਕਾਂ ਦੇ ਸਾਡੇ ਬਹੁਤ ਆਉਂਦੇ ਆ ਕੋਈ ਸਿਹਤ ਸਹੂਲਤਾਂ ਨਹੀਂ ਹੈ ਕੋਈ ਬੱਚਿਆਂ ਲਈ ਸਕੂਲ ਨਹੀਂ ਹੈ ਔਰ ਨੌਜਵਾਨ ਸਾਰੇ ਬੇਰੁਜ਼ਗਾਰ ਹੈ ਸੋ ਬ੍ਰਹਮਿੰਦਰਾ ਜੀ ਕੈਪਟਨ ਅਭਿੰਦਰ ਸਿੰਘ ਔਰ ਇਹਨਾਂ ਦੇ ਖਿਲਾਫ ਬਹੁਤ ਸਟਰੌਂਗ ਐਂਟੀ ਇਨਕੰਮਬੈਂਸੀ ਹੈ ਔਰ ਇਸ ਵਾਰ ਲੋਕਾਂ ਨੇ ਫੈਸਲਾ ਕਰ ਲਿਆ ਹੈ ਕਿ ਇਹਨਾਂ ਦੀ ਜਮਾਨਤਾ ਜਬਤ ਕਰਾਣੀ ਇਹਨਾਂ ਨੂੰ ਇੱਕ ਸਬਕ ਸਿਖਾਣਾ ਔਰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਅਸੁਖਦੇਵ ਸਿੰਘ ਜੌਨੀ ਜੀ ਜਿਹੜੇ ਸਾਬਕਾ ਐਮਪੀ ਆ ਉਹਨਾਂ ਨੇ ਕੱਲ पार्टी ਪਾਰਟੀ ਜਵਾਨ ਕਰਨੀ ਸੀ ਸੋ ਆਉਣ ਵਾਲੇ देखो ਵਿੱਚ ਤੁਸੀਂ ਦੇਖੋਗੇ ਹੋਰ ਬਹੁਤ ਸਾਰੇ ਜਿੰਨੇ ਵੀ ਉਹਨਾਂ ਦੇ ਵੱਡੇ-ਵੱਡੇ ਲੀਡਰ ਆ ਜਿਹੜੇ ਥੰਮ ਹੈ ਜਿਵੇਂ ਇਸ ਜੁਗ ਸਮਾਨ ਮੋਰਚੇ ਦੇ ਥੰਮ ਸੀ ਕਿਉਂ ਅੱਜ ਗਿਰਿਆ ਇਸੇ ਤਰ੍ਹਾਂ ਆਕਾਲੀਆਂ ਦੇ ਕਾਂਗਰਸ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਥੰਮ ਗਿਰਨਗੇ ਔਰ ਆਮ ਆਦਮੀ ਪਾਰਟੀ ਇਸ ਵਾਰ ਇੱਕ ਬਹੁਤ ਹੀ ਮੈਸਿਵ ਮжоਰਿਟੀ ਦੇ ਨਾਲ ਜਿਹੜੀਆਂ ਆਗੀਆਂ ਉਹ ਪਟਿਆਲੇ ਦੀਆਂ ਸਾਰੀਆਂ 8-8 ਦੀਆਂ 8 ਸੀਟਾਂ ਜਿੱਤੇਗੀ ਕੈਪਟਨ ਰਵਿੰਦਰ ਸਿੰਘ ਆਪਣੀ ਇਲੈਕਸ਼ਨ ਹਾਰ ਰਿਹਾ ਬ੍ਰਹਮਿੰਦਰ ਦਾ ਮੁੰਡਾ ਬੁਰੀ ਤੋ so, इस करके ਹੁਣ मैं ਬੇਨਤੀ ਕਰੂੰਗਾ ਪ੍ਰਭ ਜੋਤ ਸਿੰਘ ਜੀ ਨੂੰ ਐਡਵੋਕੇਟ ਸਾਹਿਬ ਵੀ ਉਹ ਆਪ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਉਹ ਛੱਡ ਕੇ ਆਵਾਜ਼ ਵੀ ਪਾਰਟੀ ਚ ਆਇਓ ਕੀ ਕਾਰਨ? ਮੈਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਤੇ ਸਾਰੀ ਸੰਗਤ ਦਾ ਇੱਥੇ ਆਇਆ ਨੂੰ ਜੀ ਕਹਿਣਾ ਜੀ ਐ ਕਹਿਣਾ ਅੱਜ ਅਸੀਂ ਸੰਜੁਗ ਮੈਂ ਸੰਜੁਗ ਸਮਾਜ ਮੋਰਚੇ ਨੂੰ ਛੱਡ ਕੇ बड़े सुचजे ਢੰਗ ਨਾਲ ਪੰਜਾਬ ਨੂੰ ਚਲਾਉਣ ਲਈ ਬੜੇ ਸੂਝਵਾਨ ਲੋਕਾਂ ਦੀ ਲੋੜ ਸੀ। ਪੜ੍ਹੇ ਲਿਖੇ ਲੋਕਾਂ ਦੀ ਲੋੜ ਸੀ। ਜਿਹਦੇ ਜਿਹਦੇ ਵਿੱਚ ਮੈਂ ਦੇਖਿਆ ਕਿ ਆਮ ਆਦਮੀ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੀ ਪੰਜਾਬ ਨੂੰ ਦੁਆਰਾ ਆਰਥਿਕ ਪੱਖੋਂ, ਸਮਾਜਿਕ ਪੱਖੋਂ, ਧਾਰਮਿਕ ਪੱਖੋਂ ਜੋ ਸਾਡਾ ਪੰਜਾਬ ਪਛੜ ਚੁੱਕਾ ਹੈ, ਉਹਨੂੰ ਲੀਤੇ ਲਿਆ ਸਕਦੇ ਨੇ। ਸੰਯੁਕਤ ਸਮਾਜ ਪਰ ਜਦੋਂ ਅਸੀਂ ਅੰਦਰ ਡੁਗਾਈ ਚ ਗਏ ਤਾਂ ਸੰਯੁਕਤ ਸਮਾਜ ਮੋਰਚੇ ਦੀ ਬਿਲਕੁਲ ਮਿਸਮੈਨੇਜਮੈਂਟ ਸੀ ਉਹਦੇ ਕਰਕੇ ਉਹਨਾਂ ਦੀ ਅਜ ਪੰਜਾਬ ਦੇ ਵਿੱਚ ਇਹ ਹਾਲਾਤ ਹੋਏ ਨਾ ਉਹਨਾਂ ਦੀ ਪਾਰਟੀ ਰਜਿਸਟਰਡ ਹੋਈ ਨਾ ਉਹਨੂੰ ਚੋਣ ਨਿਸ਼ਾਨ ਮਿਲੇ ਸੋ ਕਿਤੇ ਨਾ ਕਿਤੇ ਬੈਕਫੁੱਟ ਤੇ ਚਲੇ ਗਏ ਸੋ ਉਸ ਤੋਂ ਬਾਅਦ ਜਿਸ ਦਾ ਫਾਇਦਾ ਸਿੱਧਾ ਤੇ ਕਾਂਗਰਸ ਤੇ ਅਕਾਲੀ ਨੂੰ ਹੋ ਰਿਹਾ ਸੀ ਜਦੋਂ ਕਿ ਅਸੀਂ ਸਮਾਜ ਦੇ ਵਿੱਚ ਬੜਾ ਵੱਡਾ ਬਦਲਾਅ ਲਿਆਉਣ ਦੀ ਸੋਚਣਾ ਚੱਲੇ ਹੋਏ ਸੀ ਇਹ ਸਾਰਾ ਕੈਡਰ ਅੱਜ ਅਸੀਂ ਇਕੱਠਾ ਹੋਇਆ ਜੋ ਇਹ ਪਟਿਆਲਾ 2 ਦਾ ਬੜੀ ਲੰਬੀ ਸੋਚਣਾ ਚੱਲੇ ਸੀ ਵੀ ਇੱਕ ਬਦਲਾ ਲਿਆਵਾਂਗੇ ਸੋ ਉਸ ਤੋਂ ਬਾਅਦ ਸਾਨੂੰ ਇੱਕ ਆਮ ਆਦਮੀ ਪਾਰਟੀ ਐਸੀ ਪਾਰਟੀ ਦਿਖੀ ਜਿਨ੍ਹਾਂ ਦੀ ਸੋਚ ਸਾਡੇ ਨਾਲ ਰਲਦੀ ਸੀ ਔਰ ਸੰਯੁਕਤ ਸਮਾਜ ਮੋਰਚਾ ਡਾਕਟਰ ਆਪਣੇ ਰਾਜੇਵਾਲ ਸਾਹਿਬ ਜਿਨ੍ਹਾਂ ਦਾ ਪੂਰਾ ਜੋਰ ਲੱਗਿਆ ਹੋਇਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਹਰਾਇਆ ਜਾਵੇ ਮੈਂ ਤੁਹਾਡੇ ਅੱਗੇ ਰੂਬਰੂ ਹੋਏ ਗੱਲ ਕਹਿ ਰਿਹਾ ਸੋ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਅਸੀਂ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਤਾਂ ਕਿ एक चंगे समाज ਦੀ ਸਿਰਜਣਾ ਕੀਤੀ जा सके ਇਸੇ ਲਈ ਅਸੀਂ ਸਾਰੇ ਗਰੁੱਪ ਨੇ ਪੂਰੇ ਸਲਾਹ ਕੀਤੀ ਔਰ ਆ ਚਾਰ 500 ਦੀ ਟੀਮ ਨਾਲ ਅਸੀਂ ਆਮ ਆਦਮੀ ਪਾਰਟੀ ਚ ਜੁਆਇਨ ਕਰ ਰਹੇ ਹਾਂ ਇਹ ਤਾਂ ਨਹੀਂ ਵੀ ਤੁਹਾਨੂੰ ਜੇ ਆਸ਼ਰ ਸੰਭੂ ਟਿਕਟ ਨਹੀਂ ਮਿਲੀ ਕਿਉਂਕਿ ਤੁਸੀਂ ਕਹਿੰਦੇ ਸੀ ਤੇਤਰਿੰਦਰ ਕੋਰਿਆ ਦੇ ਖਿਲਾਫ ਤੁਸੀਂ ਬੋਲੇ ਸੀਗੇ ਵੀ ਹਾਂ ਸਰ ਤੁਸੀਂ ਕੈਂਡੀਡੇਟ ਆਪਣੇ ਆਪ ਅਸੀਂ ਚਾਹਦੇ ਸੀ ਇੱਕ ਚੰਗੇ ਕੈਂਡੀਡੇਟ ਆਉਣ ਜਿਨ੍ਹਾਂ ਨੇ ਮੋਰਚੇ ਦੇ ਵਿੱਚ ਕੰਮ ਕੀਤਾ ਸੀ ਔਰ ਤਰਮਿੰਦਰ ਸਪੋਲੀਆ ਜੀ ਜਿਨ੍ਹਾਂ ਨੂੰ ਤੁਸੀਂ ਵੀ ਮੇਰੇ ਨਾਲ ਡੇਢ ਸਾਲ ਇੱਥੋਂ ਤੋਂ ਲੈ ਕੇ ਦਿੱਲੀ ਤੱਕ ਕਵਰ ਕਰਦੇ ਰਹੇ ਹੋ ਕੋਈ ਦਿਨ ਐਸਾ ਨਹੀਂ ਹੋਏਗਾ ਜਿਸ ਦਿਨ ਤੁਹਾਡੇ ਕੈਮਰਿਆਂ ਦੇ ਵਿੱਚ ਤੁਹਾਡੇ ਚੈਨਲਾਂ ਦੇ ਵਿੱਚ ਮੇਰੀ ਮੇਰਾ ਡਾਟਾ ਫੀਡ ਨਹੀਂਗਾ ਔਰ ਸਪੋਲੀਆ ਸਾਹਿਬ ਕਦੇ ਕਿਸੇ ਨੇ ਦੇਖੇ ਨਹੀਂ ਉਹਨਾਂ ਦੀ ਬੈਕ ਕਾਂਗਰਸੀ ਹੈ ਉਹ ਰਜੀਵ ਗਾਂਧੀ ਦੇ ਸਟੱਡੀ ਦੇ ਕਨਵੀਨਰ ਨੇ ਸੋ ਕਿਤੇ ਨਾ ਕਿਤੇ ਬੜੀ ਵੱਡੀ ਸਾਜ ਦੇ ਤਹਿਤ ਕੈਂਡੀਡੇਟ ਖੜੇ ਕੀਤੇ ਗਏ ਉਹ ਜਿਸ ਨਾਲ ਸੰਯੁਕਤ ਸਮਾਜ ਮੋਰਚਾ ਦਾ ਗਰਾਫ ਬੜਾ ਘਟ ਡਾਊਨ ਜਾ ਰਿਹਾ ਸੀ ਔਰ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਚੰਗੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਸੀ ਔਰ ਸਾਰੇ ਹੀ ਪੜ੍ਹੇ ਲਿਖੇ ਚੰਗੇ ਸਮਾਜ ਦੇ ਲੋਕਾਂ ਨੂੰ ਅਸੀਂ ਇਕੱਠਨ ਕਰਕੇ ਐਸੀ ਪਾਰਟੀ ਬਣਾਉਣ ਜਾ ਰਹੇ ਹਾਂ ਐਸੀ ਸਰਕਾਰ ਬਣਾਉਣ ਜਾ ਰਹੇ ਹਾਂ ਜ ਜਿਹਦੇ ਨਾਲ ਕੇ ਲਈ پرفلطا ਲਈ کام ਕੀਤਾ ਜਾਏਗਾ ਸਰਬਜੀ ਸਿਰਫ ਕਿਸਾਨ ਜਿੱਥੇ ਬੰਦੇ ਤੋਂ ਨਰਾਜ਼ਗੀ ਦਿਖਾਈ ਜਾ ਰਹੀ ਹੈ ਅਸੀਂ ਸਿਰਫ ਸਮਾਜ ਮੋਰਚੇ ਤੋਂ ਬੰਨਾ ਤੋਂ ਦੇਖੋ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸੀ ਹਾਂ ਰਹਾਂਗੇ ਕਿਉਂਕਿ ਅਸੀਂ ਇੱਕ ਲੀਗਲ ਟੀਮ ਦੇ ਵਰਕ ਕਰਦੇ ਹਾਂ ਜਿੱਥੇ ਵੀ ਕੋਈ ਜਰੂਰਤ ਪੈਂਦੀ ਹੈ ਅਸੀਂ ਦਿੱਲੀ ਬੇਲਾਂ ਲਈ ਵੀ ਕੀਤਾ ਚੰਡੀਗੜ੍ਹ ਵੀ ਤੁਸੀਂ ਮੇਰੇ ਨਾਲ ਸੀ ਸਾਰੀਆਂ ਬੇਲ ਵਜ਼ਾਰਾ ਮੈਂ ਹੀ ਕਰਵਾਈਆਂ ਸੋ ਕਿਤੇ ਨਾ ਕਿਤੇ ਅਸੀਂ ਸੰਯੁਕਤ ਕਿਸਾਨ ਮੋਰਚਾ ਸਾਡੀ ਆਪਣੀ ਮਾਂ ਪਾਰਟੀ ਹੈ ਉਹ ਵੀ ਪਰ ਸੰਯੁਕਤ ਸਮਾਜ ਮੋਰਚੇ ਨੂੰ ਹੀ ਛੱਡ ਕੇ ਜਾ ਰਹੇ ਅਸੀਂ ਐਸਕੇਐਮ ਨੂੰ ਨਹੀਂ ਛੱਡ ਕੇ ਜਾ ਰਹੇ ਅਸੀਂ ਐਸਕੇਐਮ ਨਾਲ ਅਸੀਂ ਖੜੇ ਆ ਸਿਰਫ ਤੇ ਸਿਰਫ ਸੰਯੁਕਤ ਸਮਾਜ ਮੋਰਚੇ ਨੂੰ ਅੱਜ ਅਸੀਂ ਛੱਡ ਕੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਅਸੀਂ ਕਿਸੇ ਨੇ ਵੀ ਕਦੇ ਮਾੜਾ ਨਹੀਂ ਬੋਲਿਆ ਕਿਉਂਕਿ ਇਹਨਾਂ ਦੀ ਸਰਕਾਰ ਹੀ ਨਹੀਂ ਸੀ ਇੱਥੇ ਇਹਨਾਂ ਦਾ ਕੋਈ ਵਰਕ ਨਹੀਂ ਪੰਜਾਬ ਦੇ ਵਿੱਚ ਐਸਾ ਹੋਇਆ ਕਾਂਗਰਸ ਤੇ ਅਕਾਲੀ ਦਲ ਨੇ 70 ਸਾਲ ਰਾਜ ਕੀਤਾ और आम आदमी पार्टी ਦਾ ਜਿਵੇਂ ਕਿ ਦਿੱਲੀ अच्छा कैडर ਕੈਡਰ कर ਕਰ ਰਿਹਾ ਹੈ ਉਹਦੇ ਨਾਲੋਂ ਤਾਂ ਪੰਜਾਬ ਦਾ ਬਜਟ ਕਿਤੇ ਜ਼ਿਆਦਾ ਹੈ ਪਾਪੂਲੇਸ਼ਨ ਦੇ ਹਿਸਾਬ ਨਾਲ ਵੀ ਅਸੀਂ ਸਟੈਂਡ ਕਰ ਰਹੇ ਹਾਂ ਔਰ ਕਿਤੇ ਨਾ ਕਿਤੇ ਸਾਡੇ ਬਜਟ ਦੇ ਹਿਸਾਬ ਨਾਲ ਸਾਡੀ ਖਜ਼ਾਨੇ ਦੇ ਬੜਾ ਵੱਡਾ ਖੋਰਾ ਲੱਗ ਰਿਹਾ ਜਿਸ ਨੂੰ ਸੰਭਾਲਣ ਦੀ ਲੋੜ ਹੈ ਔਰ ਇੱਕ ਪੜ੍ਹੇ ਲਿਖੇ ਲੋਕ ਅੱਗੇ ਆਉਣਗੇ ਤਾਂ ਅਸੀਂ ਸੋ ਚੰਗੇ ਸਮਾਜ और ਸਿਰਜਣਾ ਕਰਾਂਗੇ ਔਰ ਲੋਕਾਂ ਲਈ ਅਗਾਵਧੂ ਸੋਚ ਨਾਲ ਲੋਕਾਂ ਦੀ ਤਰੱਕੀ ਵੱਲ ਰਾਬ ਪਹਰਾਵਾਗੇ ਜੀ ਸਾਹਿਬ ਆਪ ਤੋਂ 15 ਦਿਨ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦੇ ਖਿਲਾਫ ਮਤਲਬ ਇਹ ਤੁਸੀਂ ਐਲੀਗੇਸ਼ਨ ਲਾ ਰਹੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹ ਮਤਲਬ ਕਹਿ ਰਹੀ ਹੈ ਕਿ ਪੈਸੇ ਜਿੱਤੋ ਮਰਜ਼ੀ ਲੈ ਆਮ ਆਦਮੀ ਪਾਰਟੀ ਦੇ ਖਿਲਾਫ ਜੇ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਗਲਤ ਪ੍ਰਚਾਰ ਦੇ ਖਿਲਾਫ ਅਸੀਂ ਹੁਣ ਮੈਂ ਹੁਣ ਵੀ ਕਹਿ ਰਿਹਾ ਕਿ ਦਸ਼ੰਤ ਰਾਜਪੂਤ ਨੇ ਪੇੜ ਦਿੱਤੀ ਔਰ ਜੇ ਮੈਂ ਗਲਤ ਸੀ ਤਾਂ ਮੈਨੂੰ ਕੋਈ ਵੀ ਕਹਿ ਸਕਦਾ ਵੀ ਤੁਸੀਂ ਇੱਥੇ ਗਲਤ ਸੀ ਜਿੱਥੇ भी कोई ਗਲਤ होएगा ਭਾਵੇਂ ਸਾਡੀ ਆਪਣੀ पार्टी ਹੋਵੇ ਭਾਵੇਂ ਡਾਕਟਰ ਸਾਹਿਬ ਹੋਣ ਅਸੀਂ رائے ਵੀ ਦੇਣੀ ਹੈ ਔਰ ਖਿਲਾਫ ਵੀ ਰਵਾਂਗੇ ਕਿਉਂਕਿ ਅਸੀਂ ਚੰਗੇ ਸਮਾਜ ਦੀ ਸਿਰਜਣਾ ਕਰਨੀ ਹੈ ਗਲਤ ਕੰਮ ਕਿਤੇ ਵੀ ਹੋਏਗਾ ਭਾਵੇਂ ਆਪਣੀ ਪਾਰਟੀ 'ਚ ਹੋਵੇ ਅਸੀਂ ਉਹਦੇ ਖਿਲਾਫ ਹਮੇਸ਼ਾ ਰਵਾਂਗੇ ਸਾਨੂੰ ਇਹ ਮੋਰਚੇ ਨੇ ਸਿਖਾਇਆ ਔਰ ਅੱਜ ਅਸੀਂ ਸਿੱਖਿਆ